ਆਪਣਾ ਹੈਗਾ ਦੋ ਕਨਾਲ ਦਾ ਮਾਸ਼ਾਅੱਲਾ ਜੀ ਤੇ ਉਹ ਤੁਸੀਂ ਕਰਨਾ ਹੈ ਜੀ ਬਹੁਤ ਜੀ ਹਾਂ ਜੀ ਤੁਹਾਨੂੰ ਯਾਦ ਨਹੀਂ ਆ ਸੀ ਕਿਹੜੀ ਜਗ੍ਹਾ ਤੇ ਜੀ ਇੱਥੇ ਗੁਲਫਸ਼ਾਗ ਰੋਡ ਤੇ ਉੱਥੇ ਹੀ ਅੱਛਾ ਹਾਲੇ ਵੀ ਉੱਥੇ ਹੀ ਹੋਏ ਆ ਜੀ ਉਹ ਕੋਠੀ ਉੱਥੇ ਲੱਗੇ ਅੱਛਾ ਅੱਛਾ ਅੱਛਾ ਅੱਛਾ ਸਹੀ ਤੇ ਤੁਸੀਂ ਸਵੇਰੇ ਆ ਜਾਓ ਮੇਰੇ ਕੋਲ ਤੁਹਾਨੂੰ ਕਿੱਥੇ ਤੇ ਅੱਗੇ ਤੁਸੀਂ ਆਉਣਾ ਦੁਕਾਨ ਆ ਓਕੇ ਉਹ ਜਵੇਦੀ ਆ ਜੀ ਭਾਰੇ ਜਿਹੜੇ ਹਾਂ ਆ ਕੇ ਤੁਸੀਂ ਮੈਨੂੰ ਫੋਨ ਕਰ ਲੈਣਾ ਜੀ ਠੀਕ ਹੋ ਨਾ ਜੀ ਤੇ ਉਥੋਂ ਤੁਹਾਨੂੰ ਮੈਂ ਲੈ ਜਾਊਂਗਾ ਜੀ ਤੇ ਬਹਿ ਕੇ ਆਪਾਂ ਗੱਲ ਕਰੀਏ ਤੇ ਮਕਾਨ ਕਰੀਏ ਸ਼ੁਰੂ ਜੀ ਅਸਲ 'ਚ ਮਕਾਨ ਪਹਿਲੇ ਵੀ ਸ਼ੁਰੂ ਹੀ ਸਮਝ ਲਓ ਹਲੇ ਬੰਗ ਰਾਇ ਨਹੀਂ ਉਹ ਇਹ ਆ ਕੇ ਜੀ ਉਹ ਬੁਨਿਆਦਾਂ ਭਰੀਆਂ ਹੀ ਆ ਅੱਛਾ ਜੀ ਤੇ ਉਹ ਬਸ ਤੁਹਾਨੂੰ ਪਤਾ ਨਾ ਘਰਾਂ ਚ ਮਸਲੇ ਤਾਂ ਹੁੰਦੇ ਆ ਨਾ ਫਿਰ ਜੀ ਆਹ ਜੀ ਸੋ ਗੱਲ ਬਾਤ ਹੋ ਜਾਂ ਲੈ ਆਹ ਲੇਕਿਨ ਤੁਸੀਂ ਕੰਮ ਬਹੁਤ ਅੱਛਾ ਕਰਦੇ ਮੈਂ ਤੁਹਾਡਾ ਹਿਸਾਬ ਲਾਇਆ ਜੀ ਬਹੁਤ ਜੀ ਇਹ ਤਾਂ ਸਵੇਰੇ ਹੀ ਮੇਰੇ ਕੋ ਲੈ ਲਈਓ ਤੁਸੀਂ ਭਾਜੀ ਪਹਿਲੇ ਜਗਾ ਤੇ ਦਿਖਾ ਦਿਓ ਜਗਾ ਜਗਾ ਲੱਖ ਰੁਪਏ ਫੜ ਹੈ ਤੇ ਇਹ ਆ ਕਿ ਮੈਂ ਆਉਣਾ 15 ਕ ਦਿਨਾਂ ਤੁਹਾਨੂੰ ਕੋਈ ਲੇਬਰ ਲੂਬਰ ਦਾ ਮਸਲਾ ਬਣੂਗਾ ਜੀ ਆਹ ਸਹੀ ਆ ਇਦਾਂ ਹੀ ਹੁੰਦਾ ਲੋੜ ਪੈਂਦੀ ਰਹਿੰਦੀ ਆ ਤੇ ਅੱਜ ਹੈਗਾ ਜੀ ਮੰਗਲ ਹਾਂ ਮੰਗਲ ਤੇ ਹਫਤੇ ਅੱਧੇ ਦਿਨ ਫੇ ਸ਼ੁਰੂ ਕਰ ਦਿੰਨੇ ਜੀ ਬismillah ਕਰਕੇ ਅੱਜ ਮੈਂ ਰਾਤ ਤੱਕ ਤਾਂ ਮੈਂ ਹੋ ਜਾਣਾ ਪਾਰਕ ਹਫਤੇ ਅੱਧੇ ਦਿਨ ਤਾਂ ਪੱਕਾ ਤੁਹਾਡਾ ਹੋ ਜਾਏਗਾ ਤੇ ਬਸ ਮੋਗੀ ਜੀ ਫੋਨ ਕਰ ਤੇ ਬਸ ਠੀਕ ਹੈ ਮੈਂ 5:00 ਵਜੇ ਜਾਗ ਜਾਣਾ ਹਾਂ ਜੀ ਤੇ ਐਵੇਂ ਮੇਰੇ ਕੋਲ ਪਏ ਆ ਪੈਸੇ ਤੇ ਉਹ ਤੁਸੀਂ ਫੜ ਲਓ 30 ਲੱਖ ਰੁਪਇਆ ਆ ਬੱਸ ਆ ਕੇ ਆਪਾਂ ਮਕਾਨ ਅਸਲ ਚ ਪਹਿਲੇ ਸ਼ੁਰੂ ਕਰਾਇਆ ਸੀਗਾ ਅ ਸ਼ੁਰੂ ਮਿਸਤਰੀਆ ਕੋ ਕਰਾ ਆ ਬੁਨਿਆਦਾਂ ਦਾ ਦੱਸਿਆ ਘਰ ਪੜ ਗਏ ਆ ਉਹ ਜੀ ਕਿ ਆਪਣੇ ਨਾਲ ਹੈਗਾ ਚਾਚਿਆਂ ਦਾ ਘਰ ਆਪਣੇ ਘਰ ਦੇ ਨਾਲ ਹਾਂਜੀ ਅੱਛਾ ਤੇ ਉਹ ਵੱਡਿਆਂ ਨੇ ਦਾਦੇ ਸਾਡੇ ਨੇ ਵੰਡਿਆ ਸੀਗਾ ਇਹ ਸਾਰਾ ਜਿਹੜਾ ਹੱਤਾ ਅੱਛਾ ਉਹਨਾਂ ਦਾ ਉਹਨਾਂ ਨੂੰ ਦਿੱਤਾ ਸੀ ਸਾਡਾ ਸਾਨੂੰ ਦਿੱਤਾ ਸੀ ਅਸੀਂ ਅੱਧਾ ਬਣਾਇਆ ਸੀ ਹੁਣ ਅੱਧਾ ਲੱਗੇ ਬਣਾਉਣ ਹਾਂ ਜੀ ਸਹੀ ਆ ਤੇ ਮਿਸਤਰੀ ਲੱਗੇ ਤੁਹਾਡੇ ਵਰਗੇ ਕੰਮ ਤੇ ਅੱਛਾ ਕੋਈ 3 3 ਫੁੱਟ ਤਾਂ ਆਈਆਂ ਹੋਣੀਆਂ ਜ਼ਮੀਨ ਤੋਂ ਅੱਛਾ ਤੇ ਕੋਈ 15 ਮਿਸਤਰੀ ਸੀਗੇ ਅੱਛਾ ਕੋਈ 18 20 ਮਜ਼ਦੂਰ ਸੀਗੇ ਇਦਰੋਂ एक ਜਥਾ ਚੜਿਆ चाचे ਦੇ ਮੁੰਡਿਆਂ ਦੇ ਯਾਰਾਂ ਦਾ ਤੁਹਾਡੇ ਚਾਚੇ ਦੇ ਮੇਰੇ ਚਾਚੇ ਦੇ ਮੁੰਡਿਆਂ ਦਾ ਉਹ ਉਹ ਕਿਹੜੀ ਗੱਲੋਂ ਬਸ ਕਹਿੰਦੇ ਜੀ ਇਹ ਪਲਾਟ ਸਾਡਾ ਹਿੱਸਾ ਬਣਦਾ ਜੀ ਅੱਛਾ ਰੌਲਾ ਪਾ ਲਿਆ ਰੌਲਾ ਪਾ ਲਿਆ ਦੱਸੋ ਚਾਚਾ ਮਿਸਤਰੀ ਆਪਣੇ ਧਿਆਨੇ ਮਸਾਲੇ ਬਣਣ ਦੇ ਨੇ ਅੱਛਾ ਸਾਲਾਂ ਬੱਜੀਆਂ ਹੀ ਆ ਹਾਂ ਇੱਟਾਂ ਰੱਖਣ ਦੇ ਆ ਅੱਛਾ ਤੇ ਜਨਾਬ ਪਤਾ ਹੀ ਉਦੋਂ ਲੱਗਿਆ ਜਦੋਂ ਮਿਸਤਰੀਆਂ ਦੇ ਸਿਰ ਖੁੱਲਣੇ ਸ਼ੁਰੂ ਹੋ ਗਏ ਉਹ ਤੁਹਾਡਾ ਪਲਾਵਾ ਤੁਹਾਡਾ ਉਹ ਨਹੀਂ ਤੇ ਵਿਚਾਰੇ ਮਿਸਤਰੀਆਂ ਦਾ ਕੀ قصور ਬੱਸ ਕਹਿੰਦੇ ਸੀ ਨਹੀਂ ਕੰਮ ਕਰਨ ਦੇਣਾ ਹੁਣ ਜਿਹੜਾ ਠੇਕੇਦਾਰ ਆ ਉਹ ਪਲਾਟ ਦੇ ਸਾਹਮਣੇ ਆ ਵੱਡੀ ਸਾਰੀ ਨਿੰਮ ਅੱਛਾ ਉਹ ਮੰਝਾ ਡਾ ਕੇ ਉੱਥੇ ਬੈਠਾ ਆਇਆ ਸੀ ਅੱਛਾ ਤਿੰਨਾ ਚੌਨੇ ਫੜਿਆ ਉਹਨੂੰ ਠੇਕੇਦਾਰ ਆ ਫੇਕੇ ਦਾ ਰੂਪ ਤੇ ਇਸ ਕਿਸਮ ਦਾ ਖੋਲਿਆ ਓਏ ਹੋਏ ਤੇ ਮਾਰ ਮਾਰ ਕੇ ਨਾ ਜੀ ਜੀ ਮਿਸਤਰੀਆਂ ਨੂੰ ਲੱਤਾਂ ਤੋੜਦੀਆਂ ਬਾਵਾ ਲਾਤੀਆਂ ਤੇ ਬੁਰੇ ਹਾਲ ਤੇ ਬੌਕੇ ਦਿਹਾੜੇ ਉਹਦੇ ਨਾਲ ਠੇਕੇਦਾਰ ਹੈ ਉਹ ਅੱਜ ਹੋ ਗਿਆ ਕੋਈ ਡੇਢ ਕਿ ਮਹੀਨਾ ਹੋ ਗਿਆ ਹੋਸ਼ ਹੀ ਕਰਨ ਡਿਆ ਐਨਾ ਸਰਚ ਮਾਰੀਆਂ ਉਹਨਾਂ ਦੀ ਸਫਲਾ ਹੋਵੇ ਬੜਾ ਤਰਸ ਆ ਉਹਨਾਂ ਦਾ ਉਹ ਕੀ ਉੱਤੋਂ ਕਹਿੰਦੇ ਆ ਤੂੰ ਇਹ ਪਲਾਟ ਹੁਣ ਸ਼ੁਰੂ ਕਰਾ ਕੇ ਦਿਖਾ ਸੀ ਦੇਖਾਂਗੇ ਕਿਹੜਾ ਕੋਈ ਸਾ ਨਹੀਂ ਆਏਗਾ ਹਾਂ ਸਹੀ ਹੈ ਉਹਦਾ ਕੀ ਪੜਿਆ ਉਹ ਤੋਂ ਬਚ ਗਿਆ ਮਿਸਤਰੀ ਬਚਿਆ ਕਹਦਾ ਜੀ ਉਹ ਵਿਚਾਰਾ ਨਾ ਜਿੰਦਿਆਂ ਚ ਨਾ ਮਰਿਆਂ ਚ ਕੀ ਹੋਇਆ ਮਰ ਉਹ ਉਹ ਸ਼ਰੀ ਕਰਨ ਡਿਆ ਕਿਨੀ डेया ਹੋ ਗਿਆ ਜੀ ਡੇਢ ਮਹੀਨਾ ਹੋ ਗਿਆ ਨਹੀਂ ਤਾਂ ਸਹੌਣਾ ਉਹਦਾ ਰੋਲਾ ਮੁੱਕ ਗਿਆ ਜਗਾ ਦਾ ਉਹ ਰੋਲੇ ਨੂੰ ਛੱਡੋ ਜੀ ਤੁਸੀਂ ਹਫਤੇ ਨਾਲ ਫਿਰ ਕੰਮ ਸ਼ੁਰੂ ਕਰੋ ਨਹੀਂ ਭੋਈ ਤਾਂ ਚਾਚਾ ਤੇਰੇ ਮੂੰਹ ਕਰੇ ਨਾ ਗੱਲ ਸੁਣ ਨਾ ਰੋਲੇ ਵਾਲੇ ਜਗਾ ਤੇ ਅਸੀਂ ਕਿੱਦਾਂ ਕੰਮ ਸ਼ੁਰੂ ਕਰ ਤੇਰਾ ਕੰਮ ਚਾਚਾ ਤੂੰ ਸੱਬਲ ਇੱਕ ਰੱਖਣੀ ਕੋਲ ਇੱਕ ਰੱਖਣੀ ਕਹੀ ਮੈਂ ਤੈਨੂੰ ਕਈ ਤੇਜ਼ ਕਰਕੇ ਦੇ ਹੋਲੀ ਬਾਜਕਾਰਾ ਬੇਟਾ ਪੁੱਛੇ ਸੁੱਤੇ ਸਾਰੇ ਬਾਹਰ ਤੱਕ ਤੇਰੀ ਬਾਜ ਆਉਂਦਾ ਹੀ ਟੈਲੀਫੋਨ ਤੋਂ ਤੇ ਆਕ ਤੋਂ ਚੰਗੀ ਕਿਆਮਤ ਵਾਲੀਆਂ ਗੱਲਾਂ ਕਰਦਾ ਪਿਆ ਭਾਈ ਤੁਹਾਡਾ ਮੈਨੂੰ ਸਿਰਫ ਇਹ ਦੱਸ ਪੁੱਤਰ ਦਾ ਰੋਲਾ ਮੁਕਿਆ ਕਿ ਨਹੀਂ ਮੁਕਿਆ ਮੈਨੂੰ ਪਤਾ ਲੱਗਿਆ ਮੈਂ ਕੰਮ ਸ਼ੁਰੂ ਕਰਨਾ ਪੈਣਾ ਇਹ ਚਾਚਾ ਬਿਸ਼ਾਰਤ ਰੋਲਾ ਨਹੀਂ ਸਾਰੀ ਜ਼ਿੰਦਗੀ ਮੁਕਣਾ ਉਹ ਕਹਿੰਦੇ ਨੇ ਜਿਹੜੇ ਹੁਣ ਮਿਸਤਰੀ ਲਾਉਣੇ ਅਸੀਂ ਉਹਨਾਂ ਨੂੰ ਜਾਨੋਂ ਮਾਰਨਾ ਮੈਂ ਚਾਚਾ ਬਿਸ਼ਾਰਤ ਨੂੰ ਲਾਉਣਾ ਉੱਥੇ ਹੁਣ ਜ਼ਿਲੇ ਚਾਚਾ ਬਿਸ਼ਾਰਤ ਨੇ ਉੱਥੇ ਡਾ ਕੇ ਮੰਝਾ ਮੈਂ ਦੇਖੂਗਾ ਕਿਹੜਾ ਉਹ ਮੇਰੀ ਗੱਲ ਸੁਣ ਲੈ ਪੁੱਤਰਾ ਤੂੰ ਮੇਰਾ ਪੁੱਤਰਾ ਮੇਰੀ ਗੱਲ ਸੁਣ ਲੈ ਮੈਂ ਮਾਂ ਬਸੇ ਮੇਰਾ پلان ਹੋ ਜਾਂਦਾ ਨਾ ਤਾਂ ਰੋਲੇ ਆ ਗੱਲਾਂ ਤੇ ਪੁੱਤ ਕੰਮ ਹੀ ਨਹੀਂ ਸ਼ੁਰੂ ਕਰਦਾ ਮੈਂ ਗੱਲਾਂ ਦੋ ਤੀ ਗੱਲ ਹੈ ਕਿ ਉੱਥੇ ਉਹਨੂੰ ਕੋਈ ਨਿਤਰੀਕੇ ਦੇ ਨਾਲ ਕਾਗਜ਼ ਬਣਾਓ ਰੱਖੋ ਮਾਗੇ ਕੀਤਾ ਨਾ ਬੰਦੇ ਸਾਰੇ ਤੇਰੇ ਕੰਮ ਤੇ ਲੱਗੇ ਹੋਣ ਲੇਕਿਨ ਤੇਰਾ ਧਿਆਨ ਨਾ ਉਹਦੇ ਕੋਠੇ ਹਲ ਹੋਣਾ ਚਾਹੀਦਾ ਉਹ ਕਿਉਂ ਇਹ ਨਾ ਉੱਤੋਂ ਲੁਕ ਲੁਕ ਕੇ ਗੋਲੀਆਂ ਮਾਰਦੀ ਓਏ ਓਏ ਤੈਨੂੰ ਲੱਗੇ ਨਾ ਉੱਤੋਂ ਕੋਈ ਨਾਲੀ ਨੂਲੀ ਬੰਦੂਕ ਦੀ ਬਾਹਰ ਆਈ ਹੈ ਨੂਲੀ ਲਾ ਮੇਰੀ ਗੱਲ ਸੁਣਦਾ ਤੂੰ ਰੌਲੀ ਪਾ ਦੇਣੀ ਬੈਟੀ ਤੂੰ ਰੋ ਲੁੱਟ ਲੰਦੇ ਆ ਯਾਰ ਇਹ ਕਿਹੜੀ ਗੱਲਾਂ ਨਹੀਂ ਨਹੀਂ ਗੋਲੀਆਂ ਮਾਰਦੇ ਆ ਉਲਖ ਫਟੇ ਮੂਲਾ ਤਰਫੇ ਤੇ ਮੋਬਾਈਲ ਮੇਰੀ ਗੱਲ ਪਰ ਪੇਰਾ ਪੋਟਾ ਸੋਣਾ ਮੈਂ ਮੇਰੀ ਉਮਰ ਵੀ ਪਿਆਸੇ ਵੀ 60 70 ਸਾਲ ਉੱਤੇ ਲੱਗੇ ਹੋ ਚੱਲਿਆ ਕੱਲ ਆ ਕਿ ਅਸੀਂ ਤਾਂ ਹੈਗੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਬੰਦੇ ਬਸ ਸਾਗ ਬਸ ਐਡਾ ਇਹਨੇ ਪਤਾ ਨਹੀਂ ਇਹ ਇੱਕ ਪਿਛਲੇ ਮਿਸਤਰੀਆਂ ਦਾ ਅਸਲ ਚ ਇਹ ਜਿਹੜੇ ਮੇਰੇ ਚਾਚੇ ਦੇ ਮੁੰਡੇ ਆ ਨਾ ਇਹ ਜਿਹੜੇ ਬਾਡੀ ਬਿਲਡਰ ਬਣੇ ਹੋਏ ਆ ਜਿੰਮ ਜਾਂਦੇ ਆ ਹਾਂ ਬੰਦੂਕਾਂ ਰੱਖੀਆਂ ਸੱਬਲਾਂ ਕਈਆਂ ਹਾਂ ਓਏ ਤੇ ਛੁਰੇ ਵੱਡੇ ਵੱਡੇ ਤਲਵਾਰਾਂ ਯਾਹਲਾ ਮਾਫ ਕਰਦੇ ਯਾਹਲਾ ਤੇ ਤੇ ਕੱਲ ਗਲੀ ਚੋਂ ਲੰਗੜ ਡੈ ਤੇ ਛੁਰੇ ਫੜੇ ਹੋਏ ਓਏ ਰਾਣਾ ਜਾਦ ਲਾ ਕੇ ਬਖਾ ਮਿਸਤਰੀ ਮੇਰੀ ਗੱਲ ਸੁਣ ਪੁੱਤਰਾ ਵਾ ਤੂੰ ਰਾਤੀ 9 ਵਜੇ ਮੈਂ ਸੌਣ ਲੱਗਾ ਤੇ ਤੂੰ ਇਹੋ ਜਾ ਪੁੱਤ ਮੈਂ ਨਾ ਕੰਮ ਕਦੇ ਕੀਤਾ ਨਾ ਮੈਂ ਕਰਨਾ ਹੁਣ ਇਹਨਾਂ ਨੂੰ ਲੱਗੇਗਾ ਪਤਾ ਇਹ ਉਹ ਵਿਚਾਰਾ ਮਾੜਾ ਸਿਗਾ ਜਿਹੜਾ ਮਾਰ ਖਾ ਗਿਆ ਪੁੱਤ ਮੈਂ ਉਹਦੇ ਤੋਂ ਵੀ ਮਾੜਾ ਮੈਨੂੰ ਤੇਰਾ ਕੰਮ ਕਰਨਾ ਹੈਗਾ ਇਹ ਕਿਹੜੀ ਗੱਲ ਐ ਪਾ ਕੇ ਤੇਰਾ ਘਰ ਬਣਾਉਣਾ ਮੈਨੂੰ ਫੜੀਆਂ ਤਲਵਾਰਾਂ ਲੈ ਕੇ ਆ ਜਾਂਦੇ ਆ ਇਹ ਮੈਨੂੰ ਇਹ ਸਲਾਹਤ ਹੀ ਨਾ ਯੂਵੀ ਦੇ ਦੌਰ ਤੇ ਮੈਂ ਕੋਈ ਕੋਠੀ ਬਣਾਉਣ ਲੱਗਾ ਤਲਵਾਰਾਂ ਲੈ ਕੇ ਆ ਜਾਂਦੇ ਉੱਥੇ ਕਮਾਲ ਹੋਈ ਏ ਯਾਰ ਕਿਤਾ ਸਮਾਨ ਕੀ ਚਾਹੀਦਾ ਕਿੱਥੇ ਪਲਾਟ ਤੇ ਮੈਨੂੰ ਸਮਾਨ ਪਹਿਲੇ ਲਖਾ ਦੇ ਰਾ ਮੈਂ ਕਹਿ ਦਿਆਂ ਸਮਾਨ ਮੈਨੂੰ ਕੀ ਚਾਹੀਦਾ ਹਾਂਜੀ ਮੈਨੂੰ ਪੁੱਤ ਮੈਨੂੰ ਪੂਰੀ ਆਰਮੀ ਬਲਾ ਕੇ ਤਾਂ ਮੈਂ ਫੇਰ ਖਲੋ ਕੇ ਕੰਮ ਕਰ ਸਕਦਾ ਮੈਨੂੰ ਤੂੰ ਉੱਥੇ ਪਹਿਲਾਂ ਸੀਮੈਂਟ ਸਟਾਪ ਹਾਂ ਸਟਾ ਫੇਰ ਅੰਜ ਕਰੀ ਡਾਟਾ ਵੀ ਸਟਾ ਲਈ ਉੱਥੇ 15 20 ਉਹਦੀ ਵਜ੍ਹਾ ਜਿੰਨੇ ਮੇਰੇ ਨਾਲ ਮਜ਼ਦੂਰ ਹੋਣੇ ਨਾ ਵਿਚਾਰੇ ਤੇ ਪਤਾ ਨਹੀਂ ਕਿਸ ਚਾਰ ਡਾਟਾ ਲਗਣੀਆਂ ਕਬਰ ਚ ਕਿਸ ਪੰਜ ਲਗਣੀਆਂ ਮੈਂ ਨੂੰ ਤਾਂ ਤਿੰਨ ਚਾਰ ਹੀ ਲਗਣੀਆਂ ਮੈਂ ਤਾਂ ਵੈਸੇ ਮੜ ਪੁਜਿਆ ਹੈਗਾ ਬਸ ਚਾਚਾ ਬਿਛਾਰਾ ਜਿਹੜਾ ਤੇਰੇ ਨਾਲ ਘੂਰੀ ਵੀ ਪਾਵੇ ਤੂੰ ਢਾ ਲੈਣਾ ਉਹ ਮੈਂ ਨਹੀਂ ਇੱਕ ਅੱਖ ਤੋਂ ਤੈਨੂੰ ਵਾਸੇ ਦਿੰਦਾ ਘਾਟਾ ਭਈ ਤੂੰ ਮੇਰੇ ਨਾਲ ਘੂਰੀ ਵਾਲਾ ਕਿਉਂ ਪਾਉਣੀ ਆ ਮੈਂ ਤੂੰ ਜਿਹੜਾ ਤੇਰੇ ਆਵੇ ਨਾ ਜਿੱਲੇ ਤੂੰ ਉਹਦੇ ਨਾਲ ਦੇਖਣਾ ਨਾ ਪਾ ਕੇ ਮੈਂ ਤਾਂ ਮੇਰੀ ਅੱਖ ਤੋਂ ਕਾਣਾ ਮੈਂ ਕੋ ਘੂਰੀ ਪੈਂਦੀ ਨਹੀਂ ਮੈਂ ਨਾ ਤਾਂ ਮੇਰੀ ਸਾਰੀ ਜ਼ਿੰਦਗੀ ਮੇਰੀ ਜਨਾਨੀ ਨਾਲ ਲੜਾਈ ਗਈ ਵੀ ਤੂੰ ਆਪਣਾ 50 ਸਾਲ ਹੋ ਗਏ ਵਿਆਹ ਮੈਨੂੰ ਕਦੀ ਆਖ ਨਹੀਂ ਮਾਰੀ ਮੈਂ ਘੂਰੀ ਕਿੱਥੋਂ ਪਾਉਣੀ ਆ ਮੈਂ ਕਹਿੰਦਾ ਸੁਈ ਜੇ ਤੁਹਾਡਾ ਪਤਾ ਨਹੀਂ ਕਿ ਮੈਂ ਘੂਰੀ ਪਾਉਣੀ ਆ ਮੈਂ ਇਹ ਗਿੱਜੇ ਹੋਇਆ ਪਹਿਲੇ ਮਿਸਤਰੀ ਦੇ ਜਿਹੜਾ ਪਿਆਰ ਚੁੱਪ ਕਰਕੇ ਡਾਂਗਾ ਬੜਾ ਖਾ ਕੇ ਬਚਾਰੇ ਦੀ ਮਾੜੀ ਬਸ ਹੱਥ ਤੁਹਾਡੇ ਆ ਗਿਆ ਬਸ ਬਸ ਬੱਸ ਇੱਥੇ ਕੰਮ ਸ਼ੁਰੂ ਹੋਣਾ ਗਲੀ 'ਚ ਖੜੇ ਹੋ ਕੇ ਕਿਰਾ ਬਿਸ਼ਰਤ ਆ ਗਿਆ ਕਿਹੜਾ ਓ ਮੇਰੀ ਗੱਲ ਸੁਣਵਾ ਪਾਈ ਵੇ ਤੱਕ ਫਿਰ ਸੁਣਦਾ ਆ ਮਾਮਾ ਮਾੜਾ ਬੰਦਾ ਤੂੰ ਪੜ੍ਹਨੇ ਜਾ ਕੇ ਉੱਥੇ ਲਾਨ ਕਰਦੇ ਵੀ ਆ ਰਿਹਾ ਬਿਸ਼ਾਰਤ ਮਿਸਤਰੀ ਕੋਈ ਹੈਗੀਰਾ ਕਣੀ ਕਣੀਪੋਰਾ ਫਲਾਨੀ ਜਗ੍ਹਾ ਰਹਿੰਦਾ ਬਿਸ਼ਾਰਤ ਮਿਸਤਰੀ ਹਫ਼ਤੇੜ ਦਿਨੋਂ ਨੇ ਕੰਮ ਕਰਨ ਜੇ ਕਿਸੇ ਦਿਲ ਕਰਦਾ ਨਾ ਪਹਿਲੇ ਜਾ ਕੇ ਨਿਬੜਨ ਨੂੰ ਤੈ ਨਿਬੜ ਸਕਦਾ ਹੈ ਆ ਸੋਚ ਬਜਲੀ ਦਾ ਮੈਂ ਹੋਰ ਉਂਗਲਾ ਤੇ ਹਾਂ ਮੈਨੂੰ ਕੋਈ ਪਾਈ ਜਾਂਦਾ ਸੱਬੜਾ ਮਾਰਨ ਵਾਲੇ ਏਡੇ ਰਹਿੰਦੇ ਨਹੀਂ ਸੱਬਲਾ ਤਾ ਤੋਟਾ ਰਲਾ ਤੁਸੀਂ ਦੇ ਜਾਗਾ ਮਾਂ ਪੇਰੀ ਹੁਣ ਪਤਾ ਲੱਗੇਗਾ ਹੁਣ ਇਹਨਾਂ ਨੇ ਆਉਣਾ ਬਿਸ਼ਾਰਤ ਦੇ ਹੱਥ ਕਹਿੰਦਾ ਬਿਸ਼ਾਰਤ ਮੇਰੇ ਮੇਰੇ ਹੱਥ ਮੇਰੇ ਤੱਕ ਜਾਂ ਕੋ ਕਾੜੀ ਦਈਆ ਯਾ ਰੱਬ ਦੀ ਕਸਮ ਹੱਥ ਦੇ ਮੈਂ ਕਦੇ ਕੋਈ ਕਿਸਨ ਨੂੰ ਲਾਏ ਪਾਹ ਨਹੀਂ ਆਇਆ ਮੈਨੂੰ ਪਤਾ ਚਾਚਾ ਬਿਸ਼ਾਰਤ ਕਿੰਨੇ 6 ਮੁੰਡੇ ਆ ਨਾ ਤੇਰੇ ਅਲਹਮਦੁਲਿਲਾ ਤੱਤ ਦੇਖੀ ਉਹਨੇ ਢਾਲਣਾ ਆ ਦਬਾ ਚਾਚਾ ਬਿਸ਼ਾਰਤ ਉਹਨਾਂ ਦੀ ਬਦਮਾਸ਼ੀ ਕੱਢੇਗਾ ਚਾवला ਮੁਰ ਜਾ ਚਾਚਾ ਬਿਸ਼ਾਰਤ ਨੇ ਘੱਟਾ ਬਦਮਾਸ਼ੀ ਕੱਢਣੀ ਉਹਦੇ ਕੋ ਸਵੇਰੇ ਸਾਈਕਲ ਡੇਢ ਘੰਟੇ ਖੜਾ ਨਿਕਲਦਾ ਐਡੇ ਤੁਸੀਂ ਰਹਿੰਦੇ ਨਹੀਂ ਨਵੀਆਂ ਪਸਤੌਲਾਂ ਲੈ ਕੇ ਆਏ ਐ ਕਹਿੰਦੇ ਅਸੀਂ ਤੁਹਾਡੇ ਜਿਹੜੇ ਨਵੇਂ ਮਿਸਤਰੀ ਆਉਣੇ ਆ ਇਹ ਪਿਸਤੌਲਾਂ ਉਹਨਾਂ ਤੇ ਰਵਾ ਕਰਨੀਆਂ ਚੈੱਕ ਕਰਨੀਆਂ ਆ ਅਸੀਂ ਆ ਹਾਂਜੀ ਆ ਤੇਰੇ ਆ ਤੈਨੂੰ ਕੋ ਮਾਲਕ ਹਦਾਇਤ ਦਵੇ ਨੂੰ ਮਰ ਰਿਆ ਮਰਵਾ ਤਾਂ ਕਿ ਮੇਸੀ ਨਾਲ ਗੋਲੀ ਕਿਤਾ ਪ੍ਰਾਣੀ ਦੰਗਾਲਾਣੀ ਦਾ ਕਿਤਾ ਬਾਚੀ ਨਾ ਜਾਵੇ ਤੈਨੂੰ ਕਿਤਾ ਚਾਚੇ ਬਿਸ਼ਾਰਤ ਜ਼ਿਲ੍ਹੇ ਚਾਚੇ ਬਿਸ਼ਾਰਤ ਨੇ ਗੱਜਣਾ ਆ ਮੋੜ ਜਿਲੇ ਬਾਜ਼ਾਰ ਚ ਉਹ ਦਾਤਾ ਬਿਛਾਰਤ ਕਿ ਕਿਉਂ ਗੱਜਣਾ ਓ ਦਾਤਾ ਬਿਛਾਰਤ ਬੰਦਾ ਲਾ ਹਾਂ ਗੱਜਣਾ ਐਂਦਾ ਤੂੰ ਬਿ ਦਾਤਾ ਬਿਛਾਰਤ ਬੋਤੋਂ ਮੇਰਾ ਬਲੱਡ ਪੁੜਾ ਹੋ ਗਿਆ ਮੈਨੂੰ ਲੱਗਦਾ ਪਤਾ ਇਹਨਾਂ ਨੂੰ ਦਾਤਾ ਬਿਛਾਰਤ ਹਲੋ ਹਾਂ ਸੁਣ ਲਾ ਮੈਂ ਬੁੱਢਾ ਬੰਦਾ ਨਾ ਮੈਂ ਸਾਰੀ ਜ਼ਿੰਦਗੀ ਇਨਆਫਤ ਮੈਂ ਤੁਹਾਡਾ ਘਰ ਬਣਾ ਦਾਂਗਾ ਸਵੇਰੇ ਆਉਣਾ ਤੂੰ ਤਿੰਨ ਲੱਖ ਰੁਪਏ ਫੜਨਾ ਨਾ ਨਾਲ ਹੀ ਉਹਦੇ ਬੂਹੇ ਖੜਕਾ ਕੇ ਕਿਹਾ ਉਹ ਨਿਕਲਾ 12 ਚਾਚਾ ਬਿਛਾਰਾ ਤਾਂ ਗਿਆ ਬਸ ਕਸਿਆ ਬੂਹੇ ਖੜਕਾ ਕੇ ਲਲਕਰ ਕੇ ਕਹਦੇ ਇੱਕ ਵਾਰੀ ਕਿਆ ਮੈਂ ਉਹ ਮਿਸਟਰ ਨੀਗਾ ਜੇ ਡੰਗਾ ਖਾ ਕੇ ਸਬਲਾ ਖਾ ਕੇ ਘਰ ਪੈ ਗਿਆ ਮੈਂ ਤੁਹਾਨੂੰ ਪੈਣ ਕਰਕੇ ਪਹਿਲੇ ਮੈਨੂੰ ਗੋਲੀ ਮਾਰਦਣ ਗੋਲੀ ਬਚਨੇ ਆ ਬਸ ਚਾਚਾ ਬਿਸ਼ਾਰਤ ਤੈਨੂੰ ਆਪਾਂ ਉਥੇ ਮੰਜੀ ਨਮ ਥਲੇ ਡਾ ਦੇਣੀ ਹੈ ਅੱਛਾ ਐਸੀ ਉਥੇ ਲਾ ਦੇਣੀ ਐਲ ਸੀ ਡੀ ਅੱਛਾ ਐਲ ਸੀ ਡੀ ਲਾ ਗੋ ਤਾਂ ਚੁੱਪ ਕਰਕੇ ਸਾਰੀ ਜਿਹੜੀ ਖਬਰਾਂ ਦੇਖਿਓ اے شاباش اے بیبی میں نے ابھی داسے بیٹا میرے قتل دی خبر کینے پہ چل رہی ہے پھر تیری یار سیڈی دے اوتے اگ لگیا تیرے ماں کڈا مکاڑ نو ستاڑا نہیں او بس کام تو ਹਾ ਤੇ ਦਾ ਕਾਲ ਹੈ ਜੀ ਪਹਿਲੇ ਕਰਦਾ ਹਾਂ ਨਾ ਆਪਾਂ ਚੱਕਰ ਦੇਈ ਨਾ ਬਸ ਰਾਤ ਨੂੰ ਕਿੰਨੇ ਵਜੇ ਮੈਨੂੰ ਤੇ ਉਸ ਟਾਈਮ ਨਹੀਂ ਹੁੰਦੇ ਅੰਦਰਾਂ ਤੇ ਬੜੇ ਹੁੰਦੇ ਆ ਅੱਛਾ ਗੱਲ ਦਾ ਮੈਨੂੰ ਖਤਰਾ ਹੈ ਉਹ ਕਿਹੜੀ ਇਹਨਾਂ ਨੇ ਲਿਆਂਦੇ ਆ ਬਗਿਆੜ ਨਵੇਂ ਅੱਛਾ ਤੇ ਕਿਤੇ ਪਲਾਟ ਵੱਲੋਂ ਛੱਡ ਦੇਣ ਉਹ ਕਿੰਨੇ ਬਗਿਆੜ ਆ ਉਹਨਾਂ ਕੋਲ ਉਹਨੇ ਕੋ 15 20 ਦਾ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਆ ਏਡੇ 15 20 ਬਗਿਆੜ ਤੇ ਚਾਚੇ ਬਿਸ਼ਾਰਤ ਦੇ ਟੋਟਲ 3 ਪਾ ਗੋਸਤ ਨਹੀਂ ਹੈਗਾ ਮਰ ਰਿਆ ਕਿਉਂ ਮੇਰੀਆਂ ਟੋਟੀਆਂ ਆ ਗਈਆਂ ਨਾ ਤੇ ਤੂੰ ਉਹਨਾਂ ਬਗਿਆੜਾਂ ਨੂੰ ਖਵਾਨਾ ਚਾਚਾ ਬਿਸ਼ਾਰਤ ਤੂੰ ਸਵੇਰੇ ਨਾ ਕਿਹੜੀ ਸਵੇਰੇ ਆ 7 ਵਜੇ ਆ ਜਾ 30 ਲੱਖ ਰੁਪਏ ਲੈ ਜਾ ਅੱਛਾ ਮਾਲਕਾ 7 ਵਜੇ ਜਾਂ ਤੇ ਫਿਰ ਇਹ ਇਹ ਇਹ ਇਹ ਘਰ ਤੇ ਕਿਤੇ ਬੰਬ ਇਹ ਤਾਂ ਡੇਕਾ ਪਵੇ ਤੇ ਯਮਸਾਰਾ ਤਾਂ ਵੀ ਯਾਦ ਆਸਤਿਕ ਵਾਲਾ ਬਈ ਉਹਨੂੰ ਪਤਾ ਨਾ ਹੋਵੇ ਨਾ ਮਿਸਤਰੀ ਹੈ। ਕਰਨਾ। ਚੱਲ ਸਾਰਾ ਤੂੰ ਮੈਂ 7 ਵਜੇ ਮੈਨੂੰ ਡਿਕਣਾ ਤੂੰ। 7 ਵਜੇ ਹੈ? ਕਿਹੜੇ 7 ਵਜੇ ਮੱਤ ਕਰ ਮੈਂ ਪੈਸੇ ਗਿਣ ਕੇ ਲਫਾਫੇ ਚ ਪਾ ਕੇ ਰੱਖਦਾ। ਪੈਸੇ ਵੀ ਪੁੱਤ ਗਿਣ ਲੈ। ਇਹ ਮਸਾਲੇ ਵੀ ਪੂਰੇ ਕਰ ਲੈ ਮੁਸ਼ਕਬੂਰ ਦੀਆਂ ਬੋਤਲਾਂ ਵੀ ਰੱਖ ਲੈ ਤੇ ਪੰਜ ਸੱਤ ਕਾਟਣ ਦਾ ਰੂਲ ਵੀ ਰੱਖ ਲੈ ਕੱਠੀਆਂ 15 20 ਲਾਸ਼ਾਂ ਦਫਨਾਉਣੀਆਂ ਤੂੰ ਮਰ ਰਿਆ ਬਸ ਆ ਜਾਓ ਸਵੇਰੇ